ਭਗਵੰਤ ਮਾਨਾ ਜਿਉਂਦਾ ਰਹੇ ਚੰਗਾ ਚਾਹ ਨਾਲ ਅੰਡਾ ਦਿੱਤਾ ਇਹਨਾਂ ਦੀ ਪੈਨਸ਼ਨ ਬੰਦ ਕਰਕੇ ਜਿੱਥੇ ਭਗਵੰਤ ਮਾਨ ਦੀ ਸਲਾੰਘਾ ਕਰਨੀ ਚਾਹੀਦੀ ਹੈ ਉੱਥੇ ਸਲਾੰਘਾ ਵੀ ਕਰੋ ਤੇ ਜਿੱਥੇ ਵਿਰੋਧ ਕਰਨਾ ਚਾਹੀਦਾ ਵਿਰੋਧ ਵੀ ਕਰੋ ਫਿਰ ਪੰਜਾਬ ਸੈੱਟ ਹੋਊਗਾ ਕੱਲ ਹੀ ਕਾਂਗਰਸੀ ਵੇਲੇ ਆਪਾਂ ਇਹਨਾਂ ਨੂੰ ਖੁੱਲੇ ਛੱਡਤਾ ਸੀ ਤਾਂ ਹੀ ਇਹਨਾਂ ਨੇ ਗੰਦ ਪਾਇਆ ਤੇ ਲੁੱਟ ਕੇ ਖਾ ਗਏ ਆ ਹੁਣ ਭਗਵੰਤ ਮਾਨ ਨੇ ਜਿਹੜੀ ਪੈਨਸ਼ਨ ਬੰਦ ਪੰਚਨ ਸਾਰੇ ਵਿਧਾਇਕ ਵਿੱਚ ਲੈਵ ਹੋ ਕੇ ਹੀ ਜਾਂਦੇ ਆ ਜੀ ਸਾਡਾ ਤਾਂ ਸਰਨਾ ਨਹੀਂ ਅਸੀਂ ਬੱਚੇ ਕਿੱਥੋਂ ਪਾਲੀਏ ਕਰਪਸ਼ਨ ਹੋਊਗੀ ਅਸਿਆ ਹੁੰਦਾ ਤੁਸੀਂ ਕਹਿੰਦੇ ਹੋ ਵੀ ਅਸੀਂ ਸੇਵਾ ਕਰਦੇ ਆ ਉ ਤੁਸੀਂ ਇਹ ਗੱਲ ਬੋਲਦੇ ਹੋ ਵੀ ਅਸੀਂ ਸੇਵਾ ਕਰਦੇ ਆ ਇਹ ਕਾਦੀ ਸੇਵਾ ਹੋਈ ਲੈ ਮੈਨੂੰ ਦਿਓ ਫਿਰ ਤੁਸੀਂ 20 ਲੱਖ ਮਹੀਨਾ ਮੈਂ ਸੇਵਾ ਕਰ ਦਿੰਨਾ ਪੰਜਾਬ ਦੀ ਇਹਨਾਂ ਨੇ ਗੰਦ ਪਾ ਰੱਖਿਆ ਮਾਨਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਮੋਦੀ ਤੋਂ 1 ਰੁਪਿਆ ਲੈਣ ਦੀ ਲੋੜ ਨਹੀਂ ਖਜ਼ਾਨਾ ਇਹਨਾਂ ਨਾਲ ਹੀ ਭਰ ਵਿਦੇਸ਼ ਯਾਤਰਾ ਇਹਨਾਂ ਦੀ ਫ੍ਰੀ ਮੈਡੀਕਲ ਇਹਨਾਂ ਦਾ ਫਰੀ ਗੱਡੀਆਂ ਦਾ ਤੇਲ ਇਹਨਾਂ ਦਾ ਫਰੀ ਗੱਡੀ ਨਵੀਂ ਖਣੌੜੀ ਆ ਉੱਥੇ ਲਾਉਣ ਇਹਨਾਂ ਦਾ ਫਰੀ ਮੈਨੂੰ ਐਂ ਦੱਸਦੇ ਵੀ ਇਹਨਾਂ ਨੂੰ ਸੂਰਤ ਕੀ ਨਹੀਂ ਮਿਲ ਰਹੀ ਜਿੰਨੀ ਇਹਨਾਂ ਦੀ ਆਮਦਨਾਂ ਕਰੋੜਾਂ ਬਹੁਤ ਵਧੀਆ ਕੀਤਾ ਭਗਵਾਨ ਤੁਮਾਨਾ ਮੈਂ ਤਾਂ ਕਹਿੰਦਾ ਵੀ ਜਮਾ ਪੈਨਸ਼ਨ ਬੰਦ ਕਰ ਕਿਉਂ ਬੰਦ ਕਰ ਮੇਰੀ ਗੱਲ ਸੁਣ ਲੈ ਮਾਨਾ ਤੇਰੇ ਨਾਲ ਖੜੇ ਆ ਜਿੰਨਾ ਚਿਰ ਤੂੰ ਪੰਜਾਬ ਨਾਲ ਖੜਾ ਤੇਰੇ ਨਾਲ ਖੜੇ ਆ ਜੇ ਦਿੱਲੀ ਨਾਲ ਖੜੇਗਾ ਫਿਰ ਨਹੀਂ ਖੜਦੇ ਜੇ ਪੰਜਾਬ ਨਾਲ ਖੜੇ ਨਾਲ ਖੜੇ ਆ ਇਹ ਬੰਦਿਆਂ ਨੇ ਇੰਨਾ ਗੰਦ ਪਾਇਆ ਯਾਰ ਦੱਸ ਹੀ ਨਹੀਂ ਸਕਦੇ ਹੁਣ ਇਹਨਾਂ ਦੇ ਕਰੋੜਾਂ ਰੁਪਈਆ ਦੇ ਮਾਲਕਾ ਕਿੰਨੀ ਇਹਨਾਂ ਦੀਆਂ ਫੈਕਟਰੀਆਂ ਸੈਲਰ 100 ਕੁਸਾ ਜਿੰਨਾ ਉਹਨਾਂ ਦਾ ਟੈਕਸ ਪੈਂਦਾ ਸਾਰਾ ਫੋਨਾਂ ਦਾ 15000 ਰੁਪਏ ਲੈਂਦੇ ਆ 500 ਰੁਪਏ ਦਾ ਨੈਟ ਨਾਲ ਜਿੰਨਾ ਮਰਜੀ ਨੈਟ ਚਲਾਈ ਜਾ ਲਾਈਵ ਹੋਈ ਜਾ YouTube ਦੇਖੀ ਜਾ 500 ਰੁਪਏ ਦਾ ਮਹੀਨਾ ਲੰਘਿਆ ਦਾ 600 ਰੁਪਏ ਨਾਲ ਇਹਨਾਂ ਨੇ ਗੰਦ ਪਾ ਰੱਖਿਆ 15000 ਮਹੀਨੇ ਦਾ ਉਹ ਲੈਂਦੇ ਆ ਮੈਡੀਕਲ ਇਹਨਾਂ ਦਾ ਫ੍ਰੀ सारा ਇਹ ਸਰਕਾਰ ਦਾ ਨੁਕਸਾਨ ਕਰਦਿਆ ਸਾਰਾ ਤੇ ਮੋਦੀ ਮੇਰੀ ਗੱਲ ਸੁਣ ਮਾਨਾ ਤੈਨੂੰ ਮੋਦੀ ਕੋਲ ਜਾਣ ਦੀ ਲੋੜ ਨਹੀਂ ਮਿੰਟ ਜੀ ਦੀ ਖਜ਼ਾਨਾ ਭਰ ਜੂ ਜਿਵੇਂ ਮਲਾਜਮਾ 2004 ਤੋਂ ਬਾਅਦ ਮਲਾਜਮਾਂ ਦੀ ਪੈਨਸ਼ਨ ਬੰਦ ਕਰਤੀ 2004 ਤੋਂ ਪਾਣੀ ਦਾ ਬਿੱਲ ਇਹਨਾਂ ਨੂੰ ਫਰੀ ਬਿਜਲੀ ਇਹਨਾਂ ਨੂੰ ਫਰੀ ਮੈਡੀਕਲ ਇਹਨਾਂ ਨੂੰ ਫਰੀ ਵਿਦੇਸ਼ ਯਾਤਰਾ ਇਹਨਾਂ ਨੂੰ ਫਰੀ ਇੱਕ ਮੁਲਾਜ਼ਮ ਇੱਕ ਐਮਐਲਏ ਕਰੋੜਾਂ ਰੁਪਈਆ ਚ ਪੈ ਰਿਹਾ ਕਿੰਨੇ ਹਜ਼ਾਰਾਂ ਦੇ ਹਿਸਾਬ ਨਾਲ ਇਹ ਜਿੱਤ ਕੇ ਘਰੇ ਹਾਰ ਕੇ ਹੁਣ ਬਿੱਲੇ ਬੈਠੇ ਉਹਨਾਂ ਨੂੰ ਵੀ ਪੈਨਸ਼ਨ ਮਿਲ ਰਹੀ ਆ ਕੋਠੀਆਂ ਇਹਨਾਂ ਨੂੰ ਇਹਨਾਂ ਨੂੰ ਕੀ ਨਹੀਂ ਮਿਲ ਰਿਹਾ ਜੇ ਸਰ ਨਾਲ ਬੱਦ ਗੰਦ ਪਿਆ ਇੰਡੀਆ ਚ ਹੁਣ ਲਾਈਵ ਹੋ ਹੋ ਕਹੀ ਜਾਂਦੇ ਸਾਡਾ ਇੱਕ ਪੈਨਸਨ ਨਾਲ ਗੁਜ਼ਾਰਾ ਨਹੀਂ ਹੋਣਾ ਜੀ ਅਸੀਂ ਐ ਕਰਦਿਆਂ ਤੁਸੀਂ ਮੱਕੀ ਸਾਡੇ ਤਾਂ ਦਫ਼ਤਰਾਂ ਦੇ ਆ ਅਸੀਂ ਕੀ ਕਰੀਏ ਯਾਰਾ ਹੁਣ ਖਰਚੇ ਤੁਸੀਂ ਆਪਦੇ ਘਰੇ ਬਹਿ ਕੇ ਕੰਮ ਇਹਨਾਂ ਨੇ ਗੰਦਪਾ ਸੱਡਾ ਜਿੱਥੇ ਮਾਨਾ ਸਹੀ ਫੈਸਲਾ ਕਰਿਆ ਤੇਰੇ ਹੱਕ ਤੇ ਖੜਾਂਗੇ ਰਾਜ ਸਭਾ ਚ ਉਹਨਾਂ ਨੇ ਗੰਦਪਾਇਆ ਦਿੱਲੀ ਵਾਲਿਆਂ ਨੇ ਉਹਨਾਂ ਦੇ ਵਿਰੁੱਧ ਚ ਮੈਂ ਤਾਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਵੀ ਭਗਵੰਤ ਮਾਨ ਨੂੰ ਮਜ਼ਬੂਤ ਕਰੋ ਯਾਰ ਸਾਰਾ ਪੰਜਾਬ ਨਾਲ ਖੜੋ ਦਿੱਲੀ ਵਾਲੇ ਲਾਲੇ ਦਾ ਵਿਰੋਧ ਕਰੋ ਯਾਰ ਕੇਜਰੀਵਾਲ ਦਾ ਜਿੱਥੇ ਭਗਵੰਤ ਮਾਨ ਦੀ ਕੇਜਰੀਵਾਲ ਨਹੀਂ ਚੱਲਣ ਦਿੰਦਾ ਉਦੇ ਵਿਰੁੱਧ ਚੱਲੋ ਜਿੱਥੇ ਵੀ ਨਹੀਂ ਚੱਲਦਾ ਜਿਵੇਂ ਰਾਜ ਸਭਾ 'ਚ ਮਾਨ ਲਾਦਾ ਚੱਲਣ ਨਹੀਂ ਦਿੱਤੀ ਮਾਨ ਦੀ ਇੱਥੇ ਵਿਰੋਧ ਕਰੋ ਫੁੱਲ ਜਿੱਥੇ ਵੀ ਭਗਵੰਤ ਮਾਨ ਦੀ ਨਹੀਂ ਚੱਲਦਾ ਕੇਜਰੀਵਾਲ ਉੱਥੇ ਦਾ ਵਿਰੁੱਧ ਚੱਲੋ ਭਗਵੰਤ ਮਾਨ ਨੂੰ ਮਜ਼ਬੂਤ ਕਰੋ ਪੰਜਾਬ ਸਾਰਾ ਨਾਲ ਖੜੋ ਫੈਸਲੇ ਸਹੀ ਹੋਣਗੇ ਇਹਨਾਂ ਨੇ ਇਹ ਤਾਂ ਕਹਿੰਦੇ ਸਾਡੀਆਂ ਐਗਰੀਮੈਂਟਾਂ ਕੱਟੀਆਂ ਨਾ ਵੀ ਸਾਡਿਆਂ ਦਾ ਜਿਹੜੀਆਂ ਪੈਨਸ਼ਨਾਂ ਲੱਗਦੀਆਂ ਸੀ ਉਹਨਾਂ ਐਗਰੀਮੈਂਟਾਂ ਕੱਟੀਆਂ ਮੈਂ ਤਾਂ ਕਹਿੰਦਾ ਜਮ੍ਹਾਂ ਬੰਦ ਕਰ ਇਹਨਾਂ ਨੇ ਕੀਤਾ ਕਿ ਐ ਮੱਕੀ ਕੋਟ ਦੇ ਨਰਮਾ ਕੋਟ ਦੇ ਗੰਧ ਤਾਂ ਇਹਨਾਂ ਨੇ ਨਹੀਂ ਪਾਇਆ ਮੈਡੀਕਲ ਇਹਨਾਂ ਦਾ ਫ੍ਰੀ ਗੱਡੀਆਂ ਇਹਨਾਂ ਦੀ ਫ੍ਰੀ ਜਿਹੜੀਆਂ ਲੋਨ ਤੇ ਲੈਂਦੇ ਆ ਇਹ ਨਾ ਲਾਉਣੇ ਲਾਉਣ ਦਾ ਵਿਆਜ ਇੱਕ ਵਾਰੀ ਜਿੱਤ ਕੇ ਪੁੱਤ ਪੋਤੇ ਦੀਆਂ ਰੋਟੀਆਂ ਬਣਾ ਜਾਂਦੇ ਆ ਕਰੋੜਾਂ ਰੁਪਈਆ ਦਾ ਸੈਲਰ ਲਾ ਕੇ ਜੱਜ ਦਾਦਾ ਬਣਾ ਕੇ ਜਿੰਨਾ ਟੈਕਸ ਪੈਂਦਾ ਸਰਕਾਰ ਤੋਂ ਭਰਉਂਦੇ ਆ ਯਾਰ ਸਾਰਾ ਕੰਮ ਖਚਮਾਨਾ ਤੇਰੇ ਨਾਲ ਖੜਿਆ ਸਾਰਾ ਪੰਜਾਬ ਤੇਰੇ ਨਾਲ ਖੜੇ ਆ ਦਿੱਲੀ ਦੇ ਬਿੱਸੇ ਨਾ ਲੱਗੀ ਜੇ ਦਿੱਲੀ ਕੰਨੀ ਖੜੇਗਾ ਫਿਰ ਪੰਜਾਬ ਤੇਰੇ ਉਲਟੂ ਜੇ ਪੰਜਾਬ ਕੰਨੀ ਖੜਾ ਤੇਰੇ ਨਾਲ ਖੜਿਆ ਤੇ ਦਿੱਲੀ ਵਾਲੇ ਕੇਜਰੀਵਾਲ ਨੂੰ ਵੀ ਪੈ ਜਾ ਕਰੋ ਭਰਾਵੋ ਹੁਣ ਵਿੱਚ ਕਹਿ ਦਿੰਦੇ ਆ ਉਹ ਭਰਾਓ ਮੇਰੀ ਗੱਲ ਇਹ ਸੁਣ ਲੋ ਜੇ ਤੁਸੀਂ ਕਾਲੀ ਕਾਂਗਰਸੀਆਂ ਦਾ ਵਿਰੋਧ ਨਹੀਂ ਕੀਤਾ ਨਾ ਆ ਦਿਨ ਦੇਖਣੇ ਪੈਗੇ ਜੇ ਕਾਲੀ ਕਾਂਗਰਸੀਆਂ ਦਾ ਨਹੀਂ ਵਿਰੋਧ ਕੀਤਾ ਤੇ ਆਪਾਂ ਮਾਨ ਵਰਗੇ ਨੂੰ ਜਿਤੇ ਹੀ ਤਾਂ ਵੀ ਉਹਨਾਂ ਨੂੰ ਚੰਗੇ ਹੋਣਗੇ ਸਭ ਦਾ ਜਿੱਥੇ ਵਿਰੋਧ ਕਰਨਾ ਵਿਰੋਧ ਕਰੋ ਜਿੱਥੇ ਸਹੀ ਆ ਸਹੀ ਚੱਲੋ ਸੋਨੂੰ ਵਿਦੇਸ਼ ਯਾਤਰਾ ਸੋਨੂੰ ਫਰੀ ਇੱਥੇ ਕਿਸੇ ਨੂੰ ਵਿਚਾਰੇ ਨੂੰ 300 ਰੁਪਏ ਦਿਹਾੜੀ ਨਹੀਂ ਮਿਲਦੀ ਇਹ ਲੱਖਾਂ ਰੁਪਏ ਆਮਦਨ ਆ ਆ ਕਿੰਨੇ ਐਮਐਲਏ ਲੈਵ ਹੋਈ ਨੇ ਪਿੰਸਣ ਤੇ ਅੱਧੇ ਕਹੀਦਾ ਤਨਖਾਹ ਹੀ ਵਧਾ ਦੇ ਸੀ ਕਰਾਪਸ਼ਨ ਕਰਾਂਗੇ ਅਸਿਆ ਹੂੰ ਤਾਂ ਤੁਸੀਂ ਕਹਿੰਦੇ ਵੀ ਰਾਜ ਨਹੀਂ ਸੇਵਾ ਕਰਦੇ ਆ ਤੇ ਹੁਣ ਗੰਦ ਸਿੱਧੀ ਕਹੀ ਜਾਂਦੇ ਹੋ ਤੁਸੀਂ गंद ਪਾ ਛੱਡਿਆ ਕਹਿੰਦੇ ਸਾਡੇ ਨੂੰ ਤਨਖਾਹ ਵਧਾ ਦਿਓ ਪੈਨਸ਼ਨ ਵਧਾ ਦਿਓ ਅਸੀਂ ਕ੍ਰਾਪਸ਼ਨ ਨਹੀਂ ਕਰਦੇ ਇਹ ਮੇਰੀ ਗੱਲ ਸੁਣ ਲੈ ਮਾਨਾ ਕੈਮਰੇ ਤੇਰੇ ਨਾਲ ਖੜੇ ਇਹਨਾਂ ਦਾ ਸਾਰਾ ਕੁਝ ਬੰਦ ਕਰ ਯਾਰ ਮੋਦੀ ਮੁਰੇ ਤੈਨੂੰ ਹੱਥ ਛੱਡਣ ਦੀ ਲੋੜ ਹੀ ਨਹੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਰੇ ਪੈਸੇ ਲੁੱਟ ਰਹੇ ਆ ਖਜ਼ਾਨੇ ਦੇ ਉਹ ਬੰਦ ਕਰ ਟੂਲ ਪਲਾਜੇ ਤੇ ਫ੍ਰੀ ਜਾਂਦੇ ਆ ਗੰਨਮਾਨ ਇਹਨਾਂ ਨਾਲ ਅੱਗਰੀ ਜੇ ਫਿਰਦੇ ਆ ਕੀ ਇਹ ਤੇ ਗਨਮਾਨ ਰੱਖਣ ਦੀ ਕੀ ਲੋੜ ਹੈ ਜੇ सही हो ਹੋ ਭਰਾਵੋ ਕੈਮਰਾ ਹੋ ਵੀਡੀਓ लगी ਲੱਗੀ ਸ਼ੇਅਰ ਕਰ ਦਿਓ ਨਹੀਂ ਡਿਲੀਟ ਕਰ ਦਿਓ ਪਰ ਖਿੱਚ ਕੇ ਰੱਖੋ ਜਿੰਨੇ ਮਾਨ ਪੰਜਾਬ ਦੇ ਹੱਕ ਤੇ ਫੈਸਲੇ ਲਊਗਾ ਨਾਲ ਖੜੋ ਜੇ ਕੇਜਰੀਵਾਲ ਦਿੱਲੀ ਦਾ ਉਤੋਂ ਦੀ ਹੋ ਕੇ ਮਾਨ ਦੇ ਫੈਸਲੇ ਲੈਂਦਾ ਤਾਂ ਕੇਜਰੀਵਾਲ ਦਾ ਠੋਕੇ ਵਿਰੋਧ ਕਰੋ ਤੁਸੀਂ ਨਜ਼ਾਰਾ ਲਿਆ ਤਾਂ ਨਜ਼ਾਰਾ ਹੁਣ ਪੰਜਾਬੀ ਇੰਨੇ ਜਾਗਰਕ ਹੋ ਗਏ ਸਵਾਦ ਹੀ ਆਈ ਜਾਂਦਾ ਸਵਾਦ ਹੀ ਕਿਵੇਂ ਆਈ ਜਾਂਦਾ ਰਾਜ ਸਭਾ ਤੁਸੀਂ ਵਿਰੋਧ ਕੀਤਾ ਕਿ ਕਿਸੇ ਨੂੰ ਪਤਾ ਨਹੀਂ ਹੁੰਦਾ ਜੀ ਰਾਜ ਸਭਾ ਦੇ ਕੀ ਹੁੰਦਾ ਸਿਸਟਮ ਨਜ਼ਾਰਾ ਲਿਆ ਤਾਂ ਨਜ਼ਾਰਾ ਭਰਾਵੋ ਖਿੱਚ ਕੇ ਰੱਖੋ ਪਤਾ ਕੀ ਗੱਲ ਆ ਬਾਈ ਪਤਾ ਕੀ ਗੱਲ ਆ ਜੇ ਮੇਰੀ ਗੱਲ ਸੁਣ ਲੋ ਨਾ ਵਿਰੋਧ ਕਰੋਗੇ ਤਾਂ ਫਿਰ ਤਾਂ ਗੰਦ ਪਊਗਾ ਕੈਮਰਾ ਹੋ ਖਿੱਚ ਕੇ ਰੱਖੋ ਮਾਣ ਨਾਲ ਖੜੇ ਰਹੋ ਜਿੱਥੇ ਮਾਣ ਪੰਜਾਬ ਦੇ ਹੱਕ 'ਚ ਖੜਾ ਕਰਦੇ ਇਹਨਾਂ ਨੇ ਪਿੰਸ ਨਾ ਪੁੰਸ ਨਾ ਮੈਂ ਤਾਂ ਕਹਿੰਦਾ ਇੱਕ ਕਾਨੂੰਨ ਇਹ ਵੀ ਲੈ ਕੇ ਆ 2004 ਤੋਂ ਬਾਅਦ ਜਦੋਂ ਮੁਲਾਜ਼ਮ 60 ਸਾਲ ਸਭ ਨੂੰ ਪਤਾ ਵੀ 5 ਸਾਲਾਂ ਬਾਅਦ ਇਹ ਹਰ ਜਾਂਦੇ ਆ ਦੂਜੀ ਵਾਰ ਸੈ ਦੀ ਜਿੱਤ ਨਹੀਂ ਕਿਉਂਕਿ ਗੰਦ ਪਾਉਂਦੇ ਹੁੰਦੇ ਆ ਇਹ ਤੇ ਮਲਾਜਮ 60 ਸਾਲ ਕੰਮ ਕਰਦੇ ਆ ਉਹਨਾਂ ਤੇ ਕਾਨੂੰਨ ਲਿਆਂਦਾ ਵੀ 2004 ਤੋਂ ਬਾਅਦ ਪੈਨਸ਼ਨ किसी ਆ 2004 ਤੋਂ ਬਾਅਦ ਕਿਸੇ ਵੀ ਮਲਾਜਮ ਨੂੰ ਪੈਨਸ਼ਨ ਨਹੀਂ ਮਿਲੂ ਮਾਨਾ ਤੁਸੀਂ ਤਨੂੰਨ ਲੈ ਕੇ ਆ ਵੀ 2004 ਤੋਂ ਬਾਅਦ ਜਿੰਨੇ ਐਮਐਲ ਜਿੱਤਿਆ ਕਿਸੇ ਨੂੰ ਵੀ ਪੈਨਸ਼ਨ ਨਹੀਂ ਮਿਲੂ ਟੈਲੀਫੋਨ 15000 ਮਹੀਨਾ ਲੈਂਦਾ ਉਹ ਬੰਦ ਕਰੋ ਸਭ ਕੁਝ ਨਾ ਬੰਦ ਕਰੋ ਬਹਿ ਲੈ ਇਹਨਾਂ ਮਾਪਿਆਂ ਦਾ ਇਲਾਜ ਇਹਨਾਂ ਦਾ ਫਰੀ ਜਵਾਕਾਂ ਦਾ ਇਹਨਾਂ ਦਾ ਫਰੀ ਰਾਮ ਨਾਲ ਇਹ ਜਾਂਦੇ ਆ ਵਿਦੇਸ਼ਾਂ ਦੀ ਯਾਤਰਾ ਕਰਦੇ ਆ ਗੰਦ ਪਾਉਂਦੇ ਆ ਜਿੱਥੇ ਭਵੰਤਮਾਨ ਦਾ ਵਿਰੋਧ ਕਰਨ ਵਾਲਾ ਕਰਾਂਗੇ ਪਰ ਜਿੱਥੇ ਸਹੀ ਹੈ ਦਾ ਖੜਾਂਗੇ ਨਾਲ ਹੁਣ ਅਜ ਦੂਜੇ ਪਾਰਟੀਆਂ ਨੂੰ ਆ ਇਹ ਵੀ ਭਵੰਤਮਾਨ ਦੀ ਸਪੋਰਟ ਕਰਦਾ ਜਿੱਥੇ ਭਵੰਤਮਾਨ ਸਹੀ ਹੈ ਰ ਹਿੱਕ ਠੋਕ ਕੇ ਖੜਾਂਗੇ ਜਿੱਥੇ ਗਲਤ ਆ ਵਿਰੋਧ ਚੱਲਾਂਗੇ ਕਿਉਂ ਕਮਾਲ ਆ ਯਾਰ ਤੁਸੀਂ ਜਿਆਦੇ ਬੰਦੇ ਜੰਮਿਓ ਸਾਰਾ ਕੁਝ ਖੋ ਕੇ ਲੇ ਗਏ ਕਿੰਨੀ ਦੁੱਖ ਲੱਗਿਆ ਕਿੰਨੇ ਐਮਐਲ ਲੈਵਾਗੇ ਸਾਡੀ ਕਉ ਤੁਸੀਂ ਢਾਡੀ ਕਰੋ ਯਾਰ ਲੋਕ ਵੀ ਕਰ ਜਾ ਹੋਰ ਕੰਮ ਚਲਾਓ ਅਸਿਆ ਰਾਜਨੀਤੀ ਤੁਸੀਂ ਰਾਜਨੀਤੀ ਸੇਵਾ ਵਾਸਤੇ ਨਹੀਂ ਲੁੱਟਣੀ ਆਉਨੇ ਹੋ ਗਾਂਧੀ ਪਾਉਣ ਆਉਨੇ ਆ ਘੇਰੋ ਯਾਰ ਇਹਨਾਂ ਨੂੰ ਸਮਾਰ ਕੇ ਠੀਕ ਆ ਅਕਾਲੀਆਂ ਨੂੰ ਤਿੰਨ ਆਈਆਂ ਤੇ ਇਹਨਾਂ ਨੂੰ 18 ਆਈਆਂ ਤੇ ਅਗਲੀ ਵਾਰ ਇਹਨਾਂ ਨੂੰ ਇੱਕ ਵੀ ਸੀਟ ਨਾ ਆਵੇ ਜਿਹੜੇ ਬੰਦੇ ਘੈਂਟ ਆ ਉਹਨਾਂ ਨੂੰ ਸੀਟਾਂ ਹੋਣ ਉਹਨਾਂ ਨੂੰ ਜਿਤੇ ਆਓ ਯਾਰ ਜਿਹੜੇ ਸਹੀ ਬੰਦੇ ਆ ਤੇ ਮੇਰੀ ਗੱਲ ਸੁਣ ਲੋ ਆਮ ਆਦੀ ਪਾਰਟੀ ਵੀ ਮੇਰੀ ਗੱਲ ਸੁਣ ਤੁਸੀਂ ਆਪ ਨਹੀਂ ਜਿੱਤੇ ਇਹਨਾਂ ਨੇ 70 ਸਾਲ ਗੰਦ ਪਾਇਆ ਸੀ ਲੋਕਾਂ ਦੇ ਅੰਦਰ ਗੁੱਬਗਵਾੜ ਸੀ ਲੋਕਾਂ ਨੇ ਉਹ ਕੱਢਿਆ 70 ਸਾਲ ਇਹਨਾਂ ਨੇ ਗੰਦ ਪਾਇਆ ਗੁੱਬਗਵਾੜ ਕੱਢਿਆ ਫੇਰ ਤੁਹਾਨੂੰ ਜਿਤਾਇਆ ਕਿ ਤੁਸੀਂ ਵੀ ਹਵਾ ਕਰ ਜੋ ਤੁਸੀਂ ਵੀ ਲੋਕਾਂ ਦੇ ਕੰਮ ਕਰੋ ਤੁਸੀਂ ਇੱਕ ਫੈਸਲਾ ਗਲਤ ਕੀਤਾ ਰਾਜ ਸਭਾ ਦਾ ਕਿੱਡਾ ਰੋਲਾ ਪੈ ਗਿਆ ਮੂਰੇ ਐਮਸੀ ਦੀਆਂ ਵੋਟਾਂ ਆਉਂਦੀਆਂ ਮੇਰੀ ਗੱਲ ਸੁਣ ਲਓ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹੁੰਨਾ ਮੂਰੇ ਫੇਰ ਐਮਪੀ ਦੀਆਂ ਵੋਟਾਂ ਫੇਰ ਆਉਂਦੀਆਂ 2 ਸਾਲਾਂ ਬਾਅਦ ਜੇ ਤੁਸੀਂ ਨਾ ਕੰਮ ਡੱਕਿਆ ਤੋੜਿਆ ਸੁੱਨ ਵੀ ਹਰਾਉਣਗੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਨੀ ਡਿਲੀਟ ਕਰ ਨਹੀਂ ਨਾ ਕਰੋ ਸ਼ੇਅਰ ਆਪਾਂ ਗੱਲਾਂ ਡਰ ਕੇ ਨਹੀਂ ਕਰਦੇ ਜਿਵੇਂ ਹੱਕ ਠੋਕ ਕੇ ਜਿਵੇਂ ਸਰਿਆਂਮ ਕਹਾਂਗੇ ਵੀ ਜੇ ਦੇਸ਼ ਪਿੱਛੇ ਲਾਂਦੇ ਲੁੱਟ ਕੇ ਖਾ ਗਏ ਕਿ 20 ਹਜ਼ਾਰ ਕਰੋੜ ब्याज ਪੈ ਰਿਹਾ ਹੈਗਾ ਪੰਜਾਬ ਨੂੰ ਪੱਲੇ ਕੱਖ ਨਹੀਂ ਰਿਹਾ ਪੰਜਾਬ ਦੇ ਜੇ ਕਿਤੇ ਆਈ ਲੁੱਟ ਕੇ ਖਾਈ ਗਏ ਨਾ ਇਹ ਦੋ ਸਾਲਾਂ ਨੂੰ ਮਲਾਜ਼ਮਾਂ ਨੂੰ ਮਸਨਖਾ ਨਹੀਂ ਦਿੱਤੀ ਜਾਣੀ ਪਹਿਲਾ ਸੂਬਾ ਆਊਗਾ ਇੰਡੀਆ ਦਾ ਭਾਰਤ ਦਾ ਜਿੱਥੇ ਪੁਲਿਸ ਵੀ ਧਰਨੇ ਤੇ ਆਜੂ ਪੁਲਿਸ ਵੀ ਨਜ਼ਾਰਾ ਲਿਆ ਤਾਂ ਭਵੰਤਮਾਨਾਂ ਜਿੱਥੇ ਸਈਆਂ ਨਾਲ ਖੜਾਂਗੇ ਜਿੱਥੇ ਗਲਤਾਂ ਵਿਰੋਧ ਕਰਾਂਗੇ ਹੁਣ ਕੈਮਰਾ ਹੋ ਸਾਰਾ ਪੰਜਾਬ ਭਵੰਤਮਾਨ ਨਾਲ ਰਹੇ ਜੇ ਦਿੱਲੀ ਵਾਲਾ ਲਾਲਾ ਧੱਕਾ ਕਰਦਾ ਮੂਰੇ ਐਮਪੀ ਦੀਆਂ ਵੋਟਾਂ ਆਉਂਦੀਆਂ ਸਰੂਰ ਵਾਲੀ ਆਉਂਦੀ ਆ ਐਮਸੀ ਦੀਆਂ ਸਹਰਾਂ ਹੀ ਵੋਟਾਂ ਆਉਂਦੀਆਂ ਸਰਪੰਚੀ ਦੀਆਂ ਆਉਂਦੀਆਂ ਨਾਲ ਦੀ ਨਾਲ ਹਰਾ ਦੇਾਂਗੇ ਜੇ ਆਮ ਆਦਮੀ ਪਾਰਟੀ ਵਾਲੇ ਵੀ ਤੱਕਾ ਕਰਨਗੇ ਸੋਨੂੰ ਵੋਟਾਂ ਆਉਂਦੇ ਆਪਣੀ ਪਈਆਂ 70 ਸਾਲਾਂ ਦੇ ਉਹਨਾਂ ਦੇ ਤਪਾਏ ਨੇ ਫੇਰ ਸੋਨੂੰ ਵੋਟਾਂ ਪਈਆਂ ਤੁਸੀਂ ਵੀ ਨਾ ਹਕਾਰ ਜੋ ਨਜ਼ਾਰਾ ਲਿਆਤਾ ਮਾਨਾ ਦੱਬੀ ਚੱਲਾ ਪੈਨਸ਼ਨਾਂ ਇਹਨਾਂ ਦੀਆਂ ਬੰਦ ਕਰ 15000 ਮੋਬਾਈਲ ਦਾ ਲੈਂਦੇ ਅਸੀਂ 500 ਮਹੀਨੇ ਨਾਲ ਸਾਰ ਲੈਣੇ ਫੋਨ ਨੈਟ ਚਲਾ ਕੇ ਉਹ ਇਹਨਾਂ ਦਾ गंद ਪਾ ਛੱਡਿਆਗਾ ਕਰੋੜਾਂ ਰੁਪਏ ਦੀਆਂ ਫੈਕਟਰੀਆਂ ਕਰਪਸ਼ਨ करी ਜਾਂਦੇ फिर सारा जिन्ना का ਕ ਇਹਨਾਂ ਕੋਲੇ ਰੁਪਿਆ ਹੈਗਾ ਸਾਰਾ ਟੈਕਸ ਸਰਕਾਰ ਤੋਂ ਭਰਉਂਦੇ ਆ ਤੇ ਮੁਲਾਜ਼ਮ ਤੁਸੀਂ ਰੱਖ ਕੇ ਰਾਜੀ ਨਹੀਂ ਬੇਰੁਜ਼ਗਾਰ ਟੈਂਕਿਆਂ ਤੋਂ ਡਿੱਗੀ ਜਾਂਦੇ ਆ ਬੁਰੀ ਹਾਲਤ ਹੋ ਗਈ ਲੋਕਾਂ ਦੀ ਕਿਸੇ ਦਾ ਢੋਲ ਚ ਦਾਣੇ ਨਹੀਂ ਫਸਲ ਤੁਸੀਂ ਨਹੀਂ ਸਾਡੀ ਚੱਕ ਕੇ ਰਾਜੀ ਸਾਰੇ ਪੁੱਸਾਂ ਅਸੀਂ ਭੁੱਖੇ ਨੰਗੇ ਹੋਏ ਪਿਆ ਕਿਸੇ ਨੂੰ 200 ਰੁਪਏ ਦਿਹਾੜੀ ਦਾ ਨਹੀਂ ਬਣਦਾ ਜਿੰਨਾ ਤੁਸੀਂ ਗੰਧ ਪਾਇਆ ਕਰੋੜਾਂ ਰੁਪਏ ਲੁੱਟ ਕੇ ਮਾਨਾ मेरी ਗੱਲ ਸੁਣ ਲੈ मीटर ਨਹੀਂ ਆਪਾਂ ਲੱਗਣ ਦੇਣੇ ਕਾਇਮ ਰਹੀ ਤੇਰੇ ਨਾਲ ਖੜੂਗਾ ਭਗਵੰਤ ਮਾਨਾ ਪੰਜਾਬ ਇਹ ਮੀਟਰ ਨਹੀਂ ਲੱਗਣ ਦੇਣੇ ਵੀ ਮੋਬਾਈਲ ਵਾਂਗੂ ਪੈਸੇ ਪਵਾਉ ਤੇ ਕੰਮ ਚਲਾ ਲੋ ਖੜਾ ਰਹੀ ਨਾਲ ਅਸੀਂ ਤੇਰੇ ਨਾਲ ਖੜੇ ਆ ਜੇ ਤੂੰ ਡੋਲ ਗਿਆ ਦਿੱਲੀ ਦੀ ਚਲਾਤੀ ਫਿਰ ਪੱਲੇ ਕੱਖ ਨਹੀਂ ਕਾਇਮ ਰਹੀ ਇਹਨਾਂ ਦੇ ਰਿੰਗ ਪਾ ਕੇ ਰੱਖਣੇ ਆ ਜਮਾ ਤੇਰੇ ਨਾਲ ਖੜਾਂਗੇ ਮੋਟਰਾਂ ਦਾ ਸੀ ਦੱਸਦਾ ਯਾਰ ਮਹੀਨਾ ਕਿੱਥੋਂ ਭਰ ਦਾਂਗੇ ਬੈਲ ਬੋਲ ਨਹੀਂ ਹੱਥ ਪਰੈਣਾ ਨਾ ਘਰ ਆਲਾ ਪਰਿਆ ਜਾਵੇ ਐਨੇ ਨੇ ਬੈਲ ਨਹੀਂ ਪਰੈਣਾ ਸਾਥੋਂ ਚੁੱਪ ਚੁੱਪ ਨਾਲ ਨਹੀਂ ਖਾਣਾ ਚੱਲਣਾ ਤੇ ਆਪਦਾ ਕੈਮਰੇ ਹੀ ਮਾਨ ਕੇਜਰੀਵਾਲ ਦੇ ਪਿੱਛੇ ਵੀ ਨਾ ਲੱਗੀ ਮੋਦੀ ਦੇ ਜੇ ਮੋਦੀ ਧੱਕਾ ਕਰੂ ਸਾਰਾ ਪੰਜਾਬ ਨਾਲ ਉੱਠ ਕੇ ਰੋਡਾਂ ਤੇ ਖੜੂਗਾ ਇੱਕ ਆ ਟੂਲਪਲਾ ਜਿਹੜਾ ਵੀ ਲਾਜ ਕਰੋ ਹੁਣ ਮੈਂ ਕਹਿ ਦਿੰਦਾ ਤੁਸੀਂ ਉਹ ਲਵਾਓ ਟੂਲਪਲਾ ਜਿਹੜੇ ਕਹੀ ਜਾਂਦੇ ਆ ਵੀ ਤੁਸੀਂ ਆ ਕਹਿੰਦੇ ਹੁੰਦੇ ਆ ਆਹ ਲਵਾਓ ਜਿਹੜਾ ਮੂਰੇ ਲਾਉਂਦੇ ਹੁੰਦੇ ਸੀਸੇ ਦੇ ਮਰੇ ਹੁਣ ਯਾਦ ਨਹੀਂ ਹਾਂ ਉਹ ਕਿਉਂ ਲਵਾਈਏ ਅਸੀਂ ਪਹਿਲਾਂ ਦੱਸੋ ਅਸੀਂ ਨਹੀਂ ਲਵਾਉਂਦੇ ਯਾਰ ਅਸੀਂ ਕਾ ਲਵਾਈਏ ਅਸੀਂ ਤਾਂ ਪਿੰਡਾਂ ਵਾਲੇ ਇੱਕ ਦੂਜੇ ਦੀ ਮੰਗ ਕੇ ਗੱਡੀ ਲੈ ਕੇ ਜਾਂਦੇ ਆ ਵਿਆਹਾਂ ਚ ਕਿਉਂ ਲਵਾਈਏ ਅਸੀਂ ਅਸੀਂ ਲਵਾਉਂਦੇ ਟੂਲ ਪਲਾਜਾ ਵੀ ਹਸਾਬ ਨਾਲ ਦਿਓ ਭਰਾਵੋ ਕਾਇਮ ਰਹੋ ਘੈਂਟ ਰਹੋ ਜੇ ਸੋਨੂੰ 70 ਸਾਲ ਉਹਨਾਂ ਨੇ ਲੁੱਟਿਆ ਸੀ ਤੇ ਹਾਂ ਸੋਨੂੰ 70 ਸਾਲ ਉਹ ਤਾਂ ਹੀ ਲੁੱਟੀ ਗਏ ਤੁਸੀਂ ਕਾਇਮ ਨਹੀਂ ਠੀਕ ਆ ਭਰਾ ਬਸ ਕੈਮਰਾ ਹੋ हाँ ਹਾਂ ਠੀਕ ਆ ਠੀਕ ਆ ਭਾਈ ਵਾ ਖਿੱਚ ਕੇ ਰੱਖ ਮਾਨਾ ਨਾਲ ਖੜੇ ਆ ਬਲੇਡ ਦੇ ਇਹਨਾਂ ਨੂੰ ਮੋਦੀ ਦੀ ਮਿਹਨਤ ਕਰਨ ਦੀ ਲੋੜ ਨਹੀਂ ਕਿਵੇਂ ਮਰਜੀ ਖਜ਼ਾਨਾ ਭਰਨੀ ਜੇ ਇਹਨਾਂ ਨੂੰ ਪਾਏ ਜਾਂਗੇ ਟੁੱਟ ਕੇ ਜੇ ਇਹਨਾਂ ਦੇ ਨਾਲ ਸਹਿਮਤੀ ਜਿ ਰੱਖੀ ਤੇਰੇ ਪੱਲੇ ਕੱਖ ਨਹੀਂ ਲਾ ਤੈਨੂੰ ਇੱਕ ਗੱਲ 60 ਕਰੋੜ ਦਾ ਦਾ ਪਹਿਲਾ ਇਹਨਾਂ ਨੇ ਪੈਨਸ਼ਨਾਂ ਚ ਕਾਪੜਾ ਕੀਤਾ ਉਹਨਾਂ ਨੂੰ ਫੜ ਕੇ ਪੈਨਸ਼ਨ ਕਢਾ ਉਹਨਾਂ ਦੀ ਤੇ ਮੇਰੀ ਗੱਲ ਸੁਣ ਲੈ ਮਾਨਾ ਜਿੰਨੇ ਜ਼ਿਲ੍ਹਾ ਜੇ ਕਿ ਕਿ ਜ਼ਿਲ੍ਹੇ ਦਾ ਸਾਡੇ ਬਠਿੰਡੇ ਜ਼ਿਲ੍ਹੇ ਦਾ ਇੱਕ ਮੰਤਰੀ ਫੜ ਲੈ ਇੱਕ ਲੀਡਰ ਸਾਰੇ ਬਠਿੰਡੇ ਜ਼ਿਲ੍ਹੇ ਦਾ ਕਰਜ਼ਾ ਲੈ ਜਿਹੜਾ टूल ਪਰ ਆ ਜਾਏ ਤੇ ਇਹ ਫਾਸਟ ਟੈਗ ਲਗਾਉਣ ਨੂੰ ਕਹਿੰਦੇ ਆ ਲਵਾਓ ਨਾ ਕਿਉਂ ਲਵਾਈਏ ਯਾਰ ਪਿੰਡਾਂ ਵਾਲਿਆਂ ਮਹੀਨੇ ਸੇ ਮਹੀਨੇ ਬਾਅਦ 6 ਮਹੀਨੇ ਸਾਲ ਬਾਅਦ ਗੱਡੀ ਕੱਢਦੇ ਆ ਉਹ ਵੀ ਇੱਕ ਦੂਜੇ ਦੀ ਵਿਆਹ ਚ ਮੰਗ ਕੇ ਲੈ ਜਾਂਦੇ ਆ ਮੰਨ ਲਓ ਮੈਂ ਲਵਾਇਆ ਫਾਸਟ ਟੈਗ ਗੱਡੀ ਮੇਰੀ ਕੋਈ ਹੋਰ ਮੰਗ ਕੇ ਲੈ ਗਿਆ ਉਹ ਕੱਲਾ ਕੱਲਾ ਬੰਦਾ ਸਹਿਰ ਕਰਕੇ ਭਵੰਤਮਾਨ ਕੋਲੇ ਪਹੁੰਚਾ ਦਿਓ ਵੀ ਇਹਨਾਂ ਮੰਤਰੀਆਂ ਦਾ ਜਲੂਸ ਰੱਖੋ ਕੱਢ ਕੇ ਕਿ ਮੈਂ होया ਹੋਇਆ ਟੜਕੇ ਦੇ ਉਹ 75 ਨਾਲ ਨਹੀਂ ਸਾਡਾ ਸਰਦਾਰ ਜੀ 75000 ਨਾਲ ਅਸੀਂ ਬੱਚੇ ਪਾਲਣੇ ਬੱਚੇ ਤੁਸੀਂ ਸਾਡੇ ਜਵਾਸਤੇ ਜੰਮਿਆ ਆ ਆਪ ਦਾ ਕੰਮਕਾਰ ਕਰੋ ਤੁਸੀਂ ਤਾਂ ਕਿਵੇਂ 5 ਸਾਲ ਅਸੀਂ ਸੇਵਾ ਕਰਨ ਆਉਣੇ ਹਾਂ ਲੁੱਟਣਾ ਆਉਣੇ ਤੁਸੀਂ ਲੁੱਟਣਾ ਚਿੱਟਾ ਤੁਸੀਂ ਵੇਚਦੇ ਹੋ ਗੋਲੀਆਂ ਤੁਸੀਂ ਕਿੰਨਾ ਗੰਦ ਪਾਇਆ ਤੁਸੀਂ ਪਹਿਲੇ 70 ਸਾਲਾਂ ਕਾਇਮ ਹੋ ਕੇ ਰਹੋ ਯਾਰ ਇਹਨਾਂ ਜਲੂਸ ਕੱਢ ਕੇ ਰੱਖੋ ਆਉਣ ਵਾਲੇ ਟਾਈਮ 'ਚ ਜਿਹੜਾ ਕੈਮਰਾ ਹੋਗੇ ਆਮ ਆਦਮੀ ਪਾਰਟੀ ਦੇ ਵਿਰੁੱਧ ਸਟੈਂਡ ਲਾਉਂਗੇ ਜਿੱਥੇ ਗਲਤ ਦਾ ਜਿੱਥੇ ਸਹੀ ਆ ਨਾਲ ਖੜੋਂਗੇ ਤਾਂ ਕਾਮਯਾਬ ਹੋ ਜਾਓਗੇ ਜੇ ਫੋਕੇ ਭਗਤ ਬਣੇ ਰਹੇ ਪਾਰਟੀਆਂ ਦੇ ਪੱਲੇ ਕੱਖ ਨਹੀਂ 70 ਸਾਲ ਭਗਤ ਬਣੇ ਸੀ ਨਾ ਲੁੱਟ ਕੇ ਖਾ ਗਏ ਇੱਕ ਮਾਨਾ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਵੀ ਘੇਰਾ ਇਹਨਾਂ ਨੇ ਵੀ